guys i am jatin so welcome to my youtube channel this my friend jatin shawda and he is my friend sujal posuja so guys sada pehla challenge video da sare ne support dinu daniya sada aidha challenge huga ya Kha Khaara. Khaara. khara khara jehda khara jehda matlab woh khaapi hunda har ik ton te sada challenge ga, khare da so guys jehda haruga eh challenge jehda khara pehla piyuga ohna ki gift ditta jauga te jehda haruga ਹਾਂ ਬਾਤ ਦਾ ਸੰਗਿ ਬਾਤ ਤੇ ਉਹ ਤੇ ਜਿਹੜੀ ਟਰੂਥ ਵੀ ਪੁੱਛਿਆ ਜਾਊਗਾ ਟਰੂਥ ਅਗਲੀ ਵੀਡੀਓ 'ਚ ਤੇ ਉਹ ਤੁਸੀਂ ਕਮੈਂਟ ਬੋਚ 'ਤੇ ਜਿਹੜਾ ਹਾਰਿਆ ਤੇ ਉਹ ਦੱਸੂਗਾ ਜਿੰਨੇ ਕਮੈਂਟ ਆਊਗੇ ਉਹਦੇ ਵਿੱਚੋਂ ਦੱਸਿਆ ਜਾਊਗਾ ਅਗਲੀ ਵੀਡੀਓ 'ਚ ਸੋ ਗਾਇਸ ਕਿਪ ਕੌਡਿੰਗ ਤੁਹਾਨੂੰ ਕਰਦੇ ਹਾਂ ਸ਼ੁਰੂ ਇਦੇ ਬਾਅਦ ਤੱਕ ਤੇ ਗਾਇਜ਼ ਇੱਕ ਵਟ ਇੱਕ ਵਟ ਇੱਕ ਵਟ ਇੱਕ ਵਟ ਇੱਕ ਵਟ ਕਮੈਂਟ ਕਰ ਦੇ ਇੰਨਾ ਟਾਈਮ ਥੋੜਾ ਹੈ ਤੇ ਆਹ ਹੂੰ ਚਾਹ ਕਾਲਮੀ ਡੜੀ ਗਾ ਆਹ ਉਹ ਦੇਖੋ ਇਹ ਲਾ ਵੀ ਆ ਤੁਹਾਨੂੰ ਹਮ ਓਹ ਓਹ ਉਹ ਜਿਵੇਂ ਆ ਗਏ ਆ ਪਾਜੀ ਨੂੰ ਪੀਣਾ ਮੈਣਾ ਡੇਰ ਦੇ ਲੱਕਦਮ ਕਰਕੇ ਬਿਨਾ ਕਿ ਬਾਅਦ ਚ ਡੇਰ ਦਗਾਈਏ ਤੇ ਗਾਈ ਸਾਡਾ ਡੇਰ ਹੈਗਾ ਆਹ ਤੇ ਜਿਹੜਾ ਹਰੂਆ ਉਹ ਬਿਊਗਾ ਕੋ ਉਹ ਬੇਚ ਮੌਗੀ ਸੌਸ ਨਾਲ ਪਊਗਾ ਨਮਕ ਥਾਲ ਪਊਗਾ ਔਰੀਗানো ਕਿਆ ਮੈਂ ਤਿਆਰ ਕਰਦਾ ਪੀਤਾ ਤੋ ਗਾਈ ਜਿਹੜੇ ਜਿਹੜੇ ਮੈਨ ਤੋਂ ਕੋਈ ਵੀ ਉਹ ਪੁੱਛ ਲਿਆ ਤੁਰਤ ਤੱਕ ਕਮੈਂਟ ਬੋਸਟ ਪੋਸਟ ਕਰ ਸਕਦਾ ਕਿਉਂਕਿ ਅਸੀਂ ਗਏ ਆ ਹਾਰ ਕਿਉਂਕਿ ਮੈਂ ਕਦੇ ਖਾਣਾ ਨਹੀਂ ਕੀਤਾ ਮੇਰੇ ਆ ਇਹ ਰੋਲ ਪਿੰਨੇ ਬਾਕੀ ਅਗਲੀ ਵੀਡੀਓ ਲਈ ਸਟੇ ਟੇ ਰਹੋ ਦੇ ਆਏ ਨਮਕ ਨਮਕ ਪਾਜਮ ਚੁਸ ਕੀਦਾ ਥੋੜੀ ਪਾਈ ਇੱਕ ਤੁਮ ਤੇ ਗੱਲ ਹੋਈ ਸੀ ਇੱਕ ਤੁਮ ਤਾਂ ਭਾਈ ਰੁਕ ਜਾ ਬਾਹਰ ਨੂੰ ਮੋਟੇ ਇਕ ਤੋਂ ਦੇ ਬਾਅਦ ਇਹ ਵੀ ਹੋ ਗਿਆ ਨਾ ਕੈ ਵੀ ਚਾਹ ਦਾ ਚੋਕੀ ਪੈਂਦਾ ਪਿਆ ਲੈ ਆ ਤਾ ਤਾ ਦੇਖਿਆ ਲੈ ਉਹ ਤਾਂ ਨਹੀਂ ਨਹੀਂ ਉਹ ਤਾਂ ਇੰਨਾ ਆ ਦੇ ਕਿੰਬੜਾ ਆਹ ਨਾਲ ਬਾਹਰ ਕਾੜ ਕੇ ਬੱਸ ਸੁਣਾ ਇਹ ਓਏ ਰੋ ਰੋ ਰੋ ਰੋ ਇੱਦੀ ਇੱਦੀ ਮੀਂਹਾਂ ਚੱਲ ਚੱਲ ਇੱਕ ਮਿੰਟ ਹੋਰ ਹੀ ਗਿਆ ਨਾ ਰਹਿ ਗਿਆ ਓਏ ਇਹਨੂੰ ਵਹਿਰ ਦੇ ਜਾਂ ਅੱਜ ਇਹਨੂੰ ਦੇਖਦਾ ਪੂਰਾ ਕਰਨਾ ਹੈ ਪਾਣੀ ਦਾ ਦਬਾਅ ਕੁਸ਼ਕੀ ਹੁੰਦਾ ਗਿਆ ਇਹ ਵੱਢ ਗਈ ਹੈ ਗਾਇਜ਼ ਇਹ ਬੜੀ ਘੈਂਟ ਦੀ ਬੜੀ ਗੱਲ ਹੈ ਆਪਣੀ ਕੋਲ ਹੋਰ ਪਾਣੀ ਕੋਲ ਹੋਰ ਪਾਣੀ ਹੋਰ ਪਾਣੀ ਬੜੀ ਕਰ ਗਈ ਓਏ ਇੱਕਦਮ ਓਏ ਇੱਕਦਮ ਇਹਦੀ ਇੱਕ ਪੂਰੀ ਪੂਰਾ ਗਲਾਸ ਗਿਆ ਸੀ ਅਮੀਰ ਪਾਲਾ ਇਹ ਤਾਂ ਢੁੱਲੀ ਆ ਜਿੱਦੇ ਮੇਰੇ ਨਾਲ ਨਾ ਕੋਈ ਚੱਲ ਚੱਲ ਵੀ ਆ ਜਾ ਯਾਰ ਚੱਲ ਚੱਲ ਚੱਲ ਸਾਰਾ ਸਿੱਧਾ ਬਾਈ ਕੋਰਦ ਨੇ ਚੱਲ ਪੀ ਫਿਰ ਸਿੱਧਾ ਪੀ ਫਿਰ ਸਿੱਧਾ ਨਹੀਂ ਨਹੀਂ ਬੱਸ ਪੀ ਆ ਲੈ ਚੱਲ ਕੇ ਇਹ ਦੇਖ ਮੈਂ ਗਾਈਜ਼ ਨੇ ਵਾਰ ਵੀ ਜਰਾ ਚੱਲ ਟਾਈਮ ਨਾਲ ਬੈਣਾ ਇਦਾਂ ਹਾਲੀਵੁੱਡ ਲੱਗਦਾ ਰੂ ਹੈ ਕਿਤੇ ਫਾਇੰਡ ਖਾਊਗਾ ਗਾਈਸਿੰਗ ਗਾਈਸਿੰਗ ਗਾਈਸਿੰਗ ਇਹ ਇੱਕ ਮਿੰਟ ਆ ਦੇ ਤੋ ਤੇ ਇੱਕ ਆ ਪੀਤਾ ਕੇ ਦਰਵਾਜਾ ਲਾਣਾ ਚਲ ਚੱਲ ਦੇਖੋ ਦੁਬਾਰਾ ਮੈਂ ਜੜਾ ਕੋਲ ਜਿੰਦਾ ਬੀਤਾਂ ਤੈਨੂੰ ਵੀ ਟਾਈਮ ਇਚਾਰਜ ਕਰੀ ਗਾ ਹੋਰ ਮਿਲ ਜਾਣਾ ਇੰਦਾਂ ਦਾ ਇੱਕ ਸੈਕਿੰਡ ਹੋ ਗਏ ਦੇ ਲਈ ਵੀ ਗਿਆ ਵੈਰੀ ਗੁੱਡ ਆਈ ਬਾਈ ਚੈਲੰਜ ਚਾਹ ਰਹੇ ਆ ਮੈਂ ਹੱਥ ਤੇ ਆਪਣਾ ਨੇਲ ਕਰਦਾ ਤੇ ਸਾਡੀਆ ਕੱਪ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਾਂ ਤੇ ਜਿਹੜੀ ਸਾਡੀ ਅਗਲੀ ਵੀਡੀਓ ਆ ਬੈਲਰੀ ਤੇ ਜਿਹੜਾ ਤੁਸੀਂ ਸਵਾਲ ਪੁੱਛਿਆ ਉਹਦਾ ਤੁਹਾਨੂੰ 13 प्लस ਨਹੀਂ ਹੋਣਾ so guys thank you so much for voting our video.